ਸਤਿ ਸ਼੍ਰੀ ਅਕਾਲ ਦਰੋ ਕੀ ਹਾਲ ਚਾਲ ਹੈ ਕਰਦੇ ਨਵੇਂ ਵੀਡੀਓ ਦੀ ਸ਼ੁਰੂਆਤ ਵੈਲਕਮ ਆ ਤੁਹਾਡਾ ਮੇਰੇ ਚੈਨਲ ਬਾਲਵਾ ਬੈਠ ਜੌਣ ਦੇ चैलेंज ਜਿਹੜਾ ਕਿ ਤੁਹਾਡਾ ਵੀ ਚੈਲੰਜ ਹੈ ਤੇ ਪੂਰੀ ਪਲ ਸਪੋਟ ਕਰਨੀ ਆ ਮੇਰੇ ਵੀਰੋ ਤੇ ਸਵੇਰ ਦਾ ਟਾਈਮ ਆ 9:00 ਵਜੇ ਤੇ 1 ਮਿੰਟ ਹੋ ਗਿਆ ਤੇ ਆਪਾਂ ਚੱਲੇ ਆ ਅੱਜ ਤੁਹਾਡੇ ਆਸ ਦੇ ਵੀਡੀਓ ਬਣਾਉਣ ਆਪਾਂ ਚੱਲੇ ਆ ਮੁਕਸਰ ਸਾਹਿਬ ਮੁਕਸਰ ਸਾਹਿਬ ਜਿਹੜਾ ਹੈਗਾ ਮੰਗੀ ਦਾ ਮੇਲਾ ਲੱਗਿਆ ਹੋਇਆ ਤੇ ਕਾਫੀ ਟਾਈਮ ਹੋ ਗਿਆ ਉਹਨਾਂ ਲੱਗੇ ਨੂੰ ਤੇ ਆਪਾਂ ਨਾਲ ਦੀ ਨਾਲ ਤੋਂ ਮੂਮੀ ਲਾ ਵੀ ਕਮਾਵਾਂਗੇ ਅੱਜ ਆਪਾਂ ਤੇ ਪਹਿਲਾਂ ਤਾਂ ਯਾਰ ਬਹੁਤ ਜ਼ਿਆਦਾ ਠੰਡ ਸੀਗੀ ਤੇ ਇਸ ਕਰਕੇ ਜਿਹੜਾ ਮੇਲਾ ਆਪਾਂ ਤੁਹਾਨੂੰ ਮੋਟਾਇਆ ਨਹੀਂ ਗਾ ਪਰ ਹੁਣ ਜਿਹੜੀਆਂ ਧੁੱਪ ਨਿਕਲ ਆਈਆਂ ਤੇ ਹੁਣ ਆਪਾਂ ਤੁਹਾਨੂੰ ਮੇਲਾ ਦਿਖਾਵਾਂਗੇ ਤੇ ਚਲੋ ਚਲੋ ਬਟਿਆਂ ਦਾ ਭਰਿਆ ਹੋਇਆ ਸਾਰਾ ਜਿਹੜਾ ਥੱਲੇ ਡਿੱਗ ਪਿਆ ਤੇ ਹਾਂਜੀ ਦੋਸਤੋ ਆਪਾਂ ਜਿਹੜੇ ਕੰਮ ਆਏ ਸੀਗੇ ਉਹ ਕੰਮ ਆਪਾਂ ਨਿਬੇੜ ਲਿਆ ਤੇ ਹੁਣਿਆ ਨਾ ਘਰੇ ਚਾਚਾ ਜੀ ਹੁਣੇ ਆਉਂਦੇ ਪਏ ਆ ਤੇ ਉਹਨਾਂ ਨੂੰ ਤੁਹਾਨੂੰ ਮੈਂ ਚਾਚਾ ਜੀ ਨਾਲ ਮਲਾਉਣਾ ਵਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਤੁਹਾਨੂੰ ਅੱਜ ਮੇਲਾ ਘੁਮਾਵਾਂਗੇ ਹੋ ਸਕਦਾ ਮੈਂ ਚਾਚਾ ਜੀ ਦੇ ਨਾਲ ਹੀ ਤੁਹਾਨੂੰ ਮੇਲਾ ਘੁਮਾਵਾਂ ਪਰ ਘੁਮਾਵਾਂਗਾ ਜ਼ਰੂਰ ਤੇ ਵੇਟ ਕਰਿਓ हां जी मित्रों हो गया आपा वेले हो वे ते होना आपा कमौणा ਤੁਹਾਨੂੰ ਮੇਲਾ ਜੋ ਆਪਾ ਤੁਹਾਡੇ ਨਾਲ ਪ੍ਰੋਮਿਸ ਕੀਤਾ ਹੋਇਆ ਸੀ ਤੇ ਰੋਟੀ ਆਪਾਂ ਖਾ ਲਈ ਤੇ ਸੱਚੀ ਦੱਸਣਾ ਯਾਰ ਮਾਤਾ ਨੇ ਜਿਹੜੀ ਰੋਟੀ ਬਣਾ ਕੇ ਭੇਜੀ ਸੀ ਨਾ ਇੱਕ ਨੰਬਰ ਨਾਲ ਪਨੀਰ ਤੇ ਨਾਲ ਮਤਲਬ ਮਾਤਾ ਸਾਡੀ ਘੈਂਟ ਆ ਦੋ ਦੋ ਚੀਜ਼ਾਂ ਨਾਲ ਸਾਨੂੰ ਰੋਟੀ ਖਵਾਉਂਦੀ ਐ ਵੀ ਇੱਕ ਚੀਜ਼ ਤਾਂ ਕਹਿੰਦੇ ਖਾਣੀ ਨਹੀਂ ਰੋਟੀ ਦੇ ਵਿੱਚ ਤੇ ਦੋ ਸਬਜ਼ੀਆਂ ਦੇ ਰੋਟੀ ਤੇ ਆਪਾਂ ਖਾ ਲਈ ਤੇ ਹੁਣ ਜਿੱਦਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਵਾ ਆਪਾਂ ਜਾਣਾ ਵਾ ਤੁਹਾਨੂੰ ਮੇਲਾ ਤੇ क्योंकि ਯਾਰ ਉੱਥੇ ਰਸ਼ बहुत होना ਤੇ ਕਾਰ ਦੇ ਉੱਤੇ ਕਿੱਥੇ ਪੀ ਪੀ ਪੀ ਪੀ ਮਾਰਦੇ ਰਵਾਂਗੇ ਕੋਈ ਫਾਇਦਾ ਨਹੀਂ ਦਾ ਉਸ ਕਰਕੇ ਆਪਾਂ ਜਾਣਾ ਵਾ ਮੋਟਰਸਾਈਕਲ ਤੇ ਤੇ ਆਜੋ ਆਪਾਂ ਚੱਲਦੇ ਆ ਤੁਹਾਨੂੰ ਨਾਲੇ ਮੇਲਾ ਘੁਮਾ ਕੇ ਲਾਉਣੇ ਆ ਆਜੋ ਮਿੱਤਰੋ ਤਾਂ ਆਪਾਂ ਕੱਢ ਲਈ ਆਪਣੀ ਬਾਈਕ ਤੇ ਗਲਵਜ਼ ਵਗੈਰਾ ਵਿੱਚੇ ਪਏ ਤੇ ਇਹਦੇ ਤੇ ਤੁਹਾਨੂੰ ਅੱਜ ਵਿਖਾਉਣੇ ਆਪਾਂ ਮੇਲਾ ਤੇ ਸਟਾਰਟ ਕਰ ਲਈ मेले वाला रोड ਚੜ ਗਏ ਆ ਤੇ ਇਸ ਰੋਡ ਦੇ ਉੱਤੇ ਨਾਲ ਹੀ ਆਪਣੇ ਬਿਲਕੁਲ ਬਸ ਸਟੈਂਡ ਆ उत्ते बिल्कुल पूरे रोड ਦੇ ਉੱਤੇ ਬਿਲਕੁਲ ਪੂਰੇ ਰੋਡ ਦੇ ਉੱਤੇ ਮੇਲਾ ਲੱਗਦਾ ਬਸ ਸਟੈਂਡ ਤੋਂ ਲੈ ਕੇ ਗੁਰਦੁਆਰੇ ਵਾਲੀ ਰੋਡ ਤੱਕ ਪੂਰਾ ਉੱਪਰ ਮੇਲਾ ਲੱਗਦਾ ਜਿਹੜਾ ਇੱਥੇ ਤੇ ਆ ਦੇਖੋ ਵਿਚਾਰੇ ਕਿੰਦਾ ਬੈਠੇ ਹੋਏ ਆ ਤੇ ਐਸਾ ਮੈਂ ਜਿਹੜਾ ਬਾਜ਼ਾਰ ਦੇ ਵਿੱਚ ਮਾਲ ਲੈ ਕੇ ਚਲੇ ਜਾਂਦੇ ਤੇ ਰਾਤ ਨੂੰ ਇੱਥੇ ਰਹਿੰਦੇ ਕਿਉਂਕਿ ਉਹਨਾਂ ਆ ਕਰਕੇ ਇੱਥੇ ਰਹਿੰਦੇ ਆ ਫਾਈਨਲੀ ਆ ਜਿਹੜੀ ਮੇਲੇ ਵਾਲੀ ਰੋਡ ਆ ਗਈ ਆ ਤੇ ਰੰਗ ਕਿੰਨਾ ਜਿਆਦਾ ਸਟਾਰਟਿੰਗ ਦੇ ਵਿੱਚ ਹੀ ਰਸ਼ ਹੋ ਗਿਆ ਵਾ ਤੇ ਇਧਰਲੇ ਪਾਸੇ ਸਾਰੇ ਆਈਲੈਂਡ ਸੈਂਟਰ ਆ ਜਾਂਦੇ ਆ ਇਧਰ ਸਾਹਮਣੇ ਸਿੱਧਾ ਮੇਲਾ ਆ ਜਾਂਦਾ ਵਾ ਤਾਂ ਤੁਸੀਂ ਰਸ਼ ਦੇਖੋ ਕਿੰਨਾ ਜਿਆਦਾ ਮੇਲੇ ਦੇ ਉੱਤੇ ਰਸ਼ ਹੋਇਆ ਹੋਇਆ ਕਾਟੀ ਕਿੱਧਰ ਆ ਰਹੇ ਹੋ ਸਾਈਡ ਤੇ ਤੇ ਮੇਲੇ ਦੇ ਰਸ਼ ਥਾਰਾ ਵਿੱਚੇ ਤੇ ਦੇਖੋ ਪ੍ਰੋਪਰ ਰਸ਼ ਇਧਰ ਆਸੇ ਪਾਸੇ ਦੇ ਏਰੀਏ ਦੇ ਵਿੱਚ ਜਿਹੜੇ ਪੂਰੇ ਹੋ ਆਪਣੇ ਪੂਰੇ ਸ਼ਾਹ ਦੇ ਵਿੱਚ ਜਿਹੜਾ ਬਾਕੀ ਦਾ ਮੇਲਾ ਮੁਕਸਰ ਦਾ ਬਹੁਤ ਜ਼ਿਆਦਾ ਮਸ਼ਹੂਰ ਆ ਇੱਧਰ ਲੱਗੀਆਂ ਹੋਈਆਂ ਆਪਣੇ ਕੱਪੜੇ ਦੀਆਂ ਸੇਲਾ ਵਗੈਰਾ ਲੱਗੀਆਂ ਹੋਈਆਂ ਤੇ ਉੱਧਰ ਰਸ਼ ਦੇ ਵਿੱਚ ਆ ਰਹੇ ਲੋਕ ਤੇ ਮੇਲਾ ਇੰਜੋਏ ਕਰਦੇ ਹੋਏ ਆ ਤੇ ਉਹ ਦਿੱਲੀ ਨੰਬਰ 41 ਉਹਦਾ ਭਾਈ ਸਾਹਿਬ ਪਾਸੇ ਹੋ ਜੋ ਕਾਟੜਾਂ ਫਾਈਨਲੀ ਆਪਾਂ ਡਾਂਗ ਚੁੱਕੇ ਆ ਤੇ ਹੁਣ ਸਾਬਲੇ ਸਿੱਧਾ मेला वा इधर ਵੇਖਿਓ ਅਲਾਸ ਅਲਾਸ ਦੇ ਉਬਾਰੇ ਵਗੈਰਾ मैं ਕਹਿਣਾ ਕੋਈ ਨਾ ਜੀ ਬਹੁਤ ਕੋਈ ਜ਼ਿਆਦਾ ਕੁਝ ਲੱਗਿਆ ਹੋਇਆ ਤੇ ਸਾਹ ਦੇ ਸਾਥ ਉੱਪਰ ਪਤੰਗ ਉੱਡ ਰਹੇ ਨੇ ਕਿਆਲੀ ਜੋਦਾ कर ਬਲੌਕ ਕਰ ਰਿਆ ਤੇ ਇਹਨੂੰ ਆਪਾਂ ਪਾਸਾ ਮਾਰ ਕੇ ਲੰਘਦੇ ਹੋਏ ਤੇ ਅੱਗੇ ਦੀ ਅੱਗੇ ਦੇਖੋ ਕਿੰਨਾ ਜ਼ਿਆਦਾ ਰਸ ਅੱਗੇ ਫਿਰ ਦੋ ਗੱਡੀਆਂ ਅੱਗੇ ਫਿਰ ਬ੍ਰੇਕ ਮੱਤ ਹੈ ਕਿ ਪਰ ਆਪਾਂ ਬ੍ਰੇਕ ਨਹੀਂ ਮਾਰਦੇ ਮੇਰੇ ਵੀਡੀਓ ਕਿਉਂਕਿ गाजी साहब आज साहब ने क्वेश्चन साहब लगे हुए हैं कि पूरा अपने आप में ट्रेनिंग पे जा रहा है कि मैं या बस ओहो देखा तो मिनाराज गुप्ता मेले के बीच में आ जानी चाहिए जो वहां नहीं सी साइड पे अपन लाके ਉੱਤਰੂ ਝੂਲੇ ਵਗੈਰਾ ਲੱਗੇ ਹੋਇਆ ਝੂਲੇ ਉਹਨਾਂ ਦੇ ਚਿਹਰੇ ਬਖਾਵਾਂਗੇ ਤੇ ਅੱਜ ਤੁਹਾਨੂੰ ਸਿੰਪਲ ਇੱਧਰ ਰਾਸ਼ ਬਖਾਉਣੇ ਆ ਤੇ ਮੇਲਾ ਬਖਾਉਣੇ ਆ ਕਿੰਨਾ ਜਿਆਦਾ ਲੱਗਿਆ ਹੋਇਆ ਹੋਰ 200 ਰੁਪਏ ਕੇ ਬਾਰਾ 200 ਰੁਪਏ ਕੇ ਬਾਰਾ 200 ਇਹ ਪਾਸ ਹੋ ਆ ਆ ਵਿੱਚ ਵਜ ਨਹੀਂ ਮੁੜ ਕੇ ਫਿਰ ਮੈਨੂੰ ਲਾ ਭਾਜ ਦਿੱਤਾ ਮੈਨੂੰ ਇੱਕ ਦਿੱਕਤ ਹੋ ਜਾਂਦੀ ਕਿ ਜਿਹੜਾ ਵੀ ਆਉਂਦਾ ਹਰੇਕ ਕਹਿੰਦਾ ਵੀ ਮੈਂ ਘਾਰ ਤੇ ਮੇਲਾ ਕੋ ਬਾਦ ਤੁਰ ਕੇ ਮੇਲੇ ਨੇ ਘੁੰਮਣਾ ਚਾਹੁੰਦੇ ਇੱਥੇ ਕਰਕੇ ਜਿਹੜੇ ਵਿੱਚ ਹੈਗੇ ਆ ਆਪਾਂ ਨੂੰ ਸਾਈਡ ਤੋਂ ਕੱਟ ਮਾਰ ਕੇ ਚੋਂ ਜਾਣਾ ਪੈਣਾ ਮੇਲੇ ਦੇ ਵਿੱਚ ਤੇ ਪਾਰਕਿੰਗ ਲੋੜ ਦੀ ਜਗਾ ਨਹੀਂ ਹੈਗੀ ਪਰ ਸਾਈਡ तो ਆਪਾਂ ਨੂੰ ਕੱਟਦੇ ਹੋਏ ਆਪਾਂ ਨੂੰ प्रो ਪੈਣਾ פרו जी ਲਓ ਜੀ ਅੰਕਲ ਵੀ פרו ਡਰਾਈਵਰ ਨੇ ਤੇ ਇਹ ਵੀ ਕਹਿ ਰਿਹਾ ਸੀ ਵਿੱਚ ਦੀ ਹੀ ਜਾਣਾ ਵਾ ਲੈ ਇੱਕ ਆਪਨਾਂ ਸਟਾਇਲ ਹੋਈ ਤੇ 10 ਸਟਾਇਲ ਅੰਕਲ ਜੀ ਵਾ ਕੀ ਆ ਬਾਤ ਹੈ ਤੇ ਚਲੋ ਆਪਾਂ ਅੱਗੇ ਆ ਗਏ ਆ ਅੱਗੇ ਮੇਲੇ ਦੇ ਵਿੱਚ ਤੇ ਮੇਲੇ ਦੇ ਵਿੱਚ ਮੇਰੇ ₹50 ਦਾ ਰੱਬ ਰਸੇ ਰਿਹਾ ਹੋਇਆ ₹80 ₹100 ₹150 ਕੋਈ ਆਪਾਂ ਹਾਂ ਸੇ ਜਾਨੀ ਦੀ ਕੰਨੀ ਲਾ ਕੇ ਬੜੇ ਕਰਦੇ ਕੋਈ ਗੱਲ ਕਿੰਨਾ ਆ ਤੁਸੀਂ ਵੇਖ ਰਹੇ ਕਿ ਮੈਂ ਜਿਆਦਾ ਰਸ਼ ਹੈਗਾ ਮੇਲੇ ਦੇ ਵਿੱਚ ਤੇ ਪਤਾ ਨਹੀਂ ਐਕਸੀਡੈਂਟ ਹੋਇਆ ਕਿ ਕੀ ਚੱਕਰ ਤੇ ਇਧਰਲੇ ਪਾਸੇ ਜਿਹੜੀ ਕਫੀ ਜਾਇਆ ਨਾ ਉਹ ਗੱਡੀ ਨੂੰ ਕਰਕੇ ਆ ਰਹੀ ਹੈ ਬਾਕੀ ਵੇਖੋ ਕੀ ਟੱਕਰ ਆ ਕੀ ਨਹੀਂ ਟੱਕਰ ਹੈਗਾ ਤੇ ਜਾਂ ਤਾਂ ਸ਼ਾਇਦ ਜਾਇ ਤੇ ਐਕਸੀਡੈਂਟ ਹੋਈ ਆ I don't know ਮੈਨੂੰ ਨਹੀਂ ਪਤਾ ਕੀ ਹੋਇਆ ਪਰ ਬੈਂ ਨਾ कार ਕਾਰ ਨੂੰ ਲੈ ਕੇ ਆਉਂਦੀ ਵੀ ਆ ਤੇ ਨਿਕਲ ਜਾਊਗਾ ਇਹਦੇ ਵਿੱਚੋਂ ਕਿਨੇ ਨਿਕਲਣਾ ਜੇ ਲੱਗ ਗਿਆ ਤਾਂ ਐਵੇਂ ਲੜਾਈ ਪਾਉਗੀ ਕੋਈ ਫਾਇਦਾ ਨਹੀਂ ਹੈਗਾ ਤੋਂ ਆਪਾਂ ਨੂੰ ਵੇਟ ਕਰਨਾ ਹੀ ਵਧੀਆ ਰਹੂਗਾ ਤੋਂ ਆਪਾਂ ਵੇਟ ਕਰਦੇ ਹਾਂ ਜਦੋਂ ਨਿਕਲਦੀ ਫਿਰ ਮੈਂ ਤੁਹਾਨੂੰ ਮਿਲਦਾ ਵਾਂ ਫਾਈਨਲੀ ਜਿਹੜੀ ਰਿਕਵਰੀ ਬੈਂ interno ਆਸਤਰਾ ਮੇਰੀ ਕਿਸਮਤ ਆਦੀ ਖਰਾਬ ਹੈ ਅਕੱਲ ਅੰਡੀਆਂ ਬਾਜੋ ਵੇਖਣੀ ਪਹਿਲਾਂ ਮੁੰਡਾ ਵੇਖ ਲਾ ਜਾਣਾ ਆਪਾਂ ਜਾ ਰਹੇ ਹਾਂ ਮੇਲਾ ਬਸ ਕੋ ਉਸ ਨੂੰ ਇੰਜੋਏ ਕਰੋ ਤੁਹਾਡਾ ਫਰਾਗੋ ਸਭ ਇੰਜੋਏ ਕਰਾਉਗਾ ਜੂਦੇ ਚਿੱਟੂ ਆ ਜੇ ਤੇਰੇ ਚਲੋ ਜਾਂਦੇ ਆਪਾਂ ਦੇਖੋ ਬਸ ਮੈਂ ਲਾ ਕਰੂੰ ਬਾਏ ਇੱਥੇ ਟੋਕੀਆਂ ਵਗੈਰਾ ਕੋਈ ਨਾ ਇਹ ਨੇ ਜਿਹੜਾ ਇਵਾਈ ਕਰ ਰਹੇ ਨੇ ਤੇ ਚਲੋ ਕਿਸੇ ਵੀ ਇਵਾਈ ਕਰਦੇ ਹੋ ਤਾਂ ਲਾਲ ਮੇਰੇ ਦੋਸਤੋ ਇੱਕ ਕਮੈਂਟਰੀ ਕਿਦਾਂ ਦੀ ਲੱਗੀ ਭਰਾ ਜਰੂਰ ਦੱਸਿਆ ਜੇ ਤੇ ਮੇਲਾ ਬਹੁਤ ਜੀ ਚਾਹਣ ਦਿਓ